ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਹੜਾ ਮੈਂ ਗਾਣਾ ਗਾਉਣ ਲੱਗਾ ਹਾਂ ਇਹ ਇਸ ਦਾ ਭਗਤ ਸਿੰਘ ਦੀ ਲਾਈਫ ਤੇ ਲਿਖਿਆ ਹੈ ਮੇਰੇ ਆਪ ਜਗਦੀ ਬਾਣੀ ਸੈਲਫ ਕੰਪੋਜ਼ਡ ਗਾਣਾ ਉਮੀਦ ਆ आवे मेरी लाशियो दी तो मिसरेndarrayे जोदे मुठे किसे ने सिखिया रे नाम है लाशियो दी तो मिसरेndarrayे मोनू लगे बस तोले ही पहचान ओ सदी लगे बस तोले ही पहचान ओ सदी पर असली कमाई उही सोच दाई सी कि को गल तो सी नहींदा ओ ਕਿੰਦਾ ਗੋਰੇ ਪਿੱਛੋਂ ਪੂਰਿਆਂ ਨੇ ਲੁੱਟ ਲੈਣਾ ਏ ਗੋਰੇ ਪਿੱਛੋਂ ਪੂਰਿਆਂ ਨੇ ਲੁੱਟ ਲੈਣਾ ਅੱਜ ਦੇਖਿਓ ਦੀ ਗੱਲ ਮੈਂ ਸੱਚ ਕਰਦੇ ਜੋਦੇ ਮੁਰੇ ਕਿਵੇਂ ਸਿੱਖਿਆ ਹੈ ਨਾਮ